ਅਸਲ 'ਚ ਧੋਖਾ ਤਾਂ ਆਪਾਂ ਦੋਵੇਂ ਹੀ ਖਾ ਕੇ ਸੱਜਣਾ ਮੈਂ ਤੈਨੂੰ ਹੋਰਾਂ ਨਾਲੋਂ ਅਲੱਗ ਸਮਝਦਾ ਰਿਹਾ ਤੇ ਤੂੰ ਮੈਨੂੰ ਹੋਰਾਂ ਵਰਗਾ ਹੀ ਸਮਝਿਆ